ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਕੱਲ ਬੇਅਦਬੀ ਦੀ ਘਟਨਾਮ ਦਿੱਤਾ ਗਿਆ ਹੈ ਇਹ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਇਹ ਜੋ ਸ਼ਖਸ਼ ਬੇਅਦਬੀ इसने ਦੇ ਮਨਸੂਬੇ ਨਾਲ ਆਇਆ ਸੀ ਪਹਿਲਾਂ ਇਸ ਨੇ ਮਹਿਲਾ ਨੂੰ ਕਿਸ ਤਰ੍ਹਾਂ ਟੱਚ ਕੀਤਾ ਦੇਖੋ ਤੁਸੀਂ ਸਾਫ਼ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਅ ਸੋ ਉਸ ਤੋਂ ਬਾਅਦ ਗੋਲਕ ਦੇ ਉੱਪਰ ਪੈਰ ਧਰ ਕੇ ਜੋ ਮਾਤਾ इस ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਸੋ ਤੁਸੀਂ ਦਰਸ਼ਕੋ ਕਮੈਂਟ ਕਰਕੇ ਆਪ ਖੁਦ ਦੱਸੋ ਸੋ ਇਸ ਦਰਬ ਦੇ ਵਿੱਚ ਸਾਡੀ ਗੱਲਬਾਤ ਮੰਦਰ ਕਮੇਟੀ ਦੇ ਬਾਈਸ ਪ੍ਰਧਾਨ ਨਾਲ ਵੀ ਹੋਈ ਹੈ ਉਸ ਤੋਂ ਬਾਅਦ ਪੰਡਤ ਜੀ ਨਾਲ ਵੀ ਸਾਡੀ ਮੁਲਾਕਾਤ ਹੋਈ ਆ ਸੋ ਉਹਨਾਂ ਦਾ ਕੀ ਕਹਿਣਾ ਸੋ ਆਓ ਦੇਖਦੇ ਹਾਂ ਅੱਜ ਤੇ ਮੈਂ ਹਾਂ ਤੁਹਾਡਾ ਆਪਣਾ ਸਿੰਦਰ ਸਿੰਘ ਜਿਸ ਤਰ੍ਹਾਂ ਗੱਲ ਕਰ ਲਈ ਆਪਾਂ ਪਟਿਆਲਾ ਦੀ ਪਟਿਆਲਾ ਦੇ ਕਾਲੀ ਦੇਵੀ ਦੇ ਮੰਦਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਕੱਲ ਇੱਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਸਦਰਬ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਬਾਈਸ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਨਮਸਕਾਰ ਜੀ ਦੇਖੋ ਜੀ ਕੱਲ ਜਿਹੜੀ ਇੱਕ ਮੰਦਬਾਗੀ ਘਟਨਾ ਪਟਿਆਲੇ ਖਾਲੀ ਮਾਤਾ ਮੰਦਰ ਦੇ ਵਿੱਚ ਹੋਈ ਸੀ ਜੀ ਉਹਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜੀ ਜੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੀ ਹਮੇਸ਼ਾ ਹੀ ਲਿਪਾ ਪੋਤੀ ਕਰਦਾ ਹੈ ਪ੍ਰਸ਼ਾਸਨ ਕੀ ਉਹ ਮੰਦਬੁੱਧੀ ਸੀਗਾ ਜੀ ਜੇ ਤਾਂ ਸਾਨੂੰ ਪਹਿਲਾਂ ਹੀ ਉਮੀਦ ਸੀ ਕਿਉਂਕਿ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੀ ਵੀ ਘਟਨਾਵਾਂ ਹੋਈਆਂ ਉਹਦੇ ਵਿੱਚ ਪ੍ਰਸ਼ਾਸਨ ਦਾ ਇਹੀ ਕਹਿਣਾ हिंदू ਤਖਤ ਵੱਲੋਂ ਪ੍ਰਸ਼ਾਸਨ ਨੂੰ ਮੰਗ ਕਰੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਿੰਨੇ ਕ ਮੰਦਬੁੱਧੀ ਪੰਜਾਬ 'ਚ ਆ ਗਏ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇਹਦੇ ਪਿੱਛੇ ਜਿਹੜੀ ਵੀ ਤਾਕਤਾਂ ਕੰਮ ਕਰ ਰਹੀ ਨੇ ਚਾਹੇ ਉਹ ਪੋਲਿਟਿਕਲ ਪਾਰਟੀਆਂ ਨੇ ਚਾਹੇ ਯਾ ਇੰਟਰਨੈਸ਼ਨਲ ਕੋਈ ਤਾਕਤ ਹੈ ਉਹਦਾ ਪਤਾ ਲਗਾਇਆ ਜਾਵੇ ਤਾਂ ਕਿ ਪੰਜਾਬ ਦਾ ਹਿੰਦੂ ਔਰ ਸਿੱਖ ਸਮਾਜ ਮਿਲ ਕੇ ਉਹਨੂੰ ਦੰਡਿਤ ਕਰ ਸਕੇ ਤੁਸੀਂ ਕੀ ਦੇਖਦੇ ਹੋ ਜੋ ਇਹ ਰਾਜਨੀਤਿਕ ਸਟੰਡ ਖੜਿਆ ਜਾ ਰਿਹਾ ਜਾਂ ਕਿਸ ਤਰ੍ਹਾਂ ਕੀ ਲੱਗਦਾ ਤੁਹਾਨੂੰ ਇਹ ਦੇਖੋ ਇਲੈਕਸ਼ਨ ਨੇੜੇ ਨੇ ਰਾਜਨੀਤਿਕ ਸਟੰਡ ਵੀ ਇਸ ਤਰ੍ਹਾਂ ਦੇ ਵਿੱਚ ਤੁਸੀਂ ਕੀ ਮੰਗ ਕਰਦੇ ਹੋ ਜੋ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੀ ਕਿਸ ਤਰ੍ਹਾਂ ਦੀ ਤੁਹਾਨੂੰ ਆਪਣਾ ਇਹ ਲੱਗਦਾ ਵੀ ਕਿਸ ਤਰ੍ਹਾਂ ਦਾ ਦੇਣੇ ਚਾਹੀਦੀ ਆ ਸਜਾ ਦੇਣੀ ਚਾਹੀਦੀ ਹੈ ਅਸੀਂ ਸਿਰਫ ਕਾਲੀ ਮਾਤਾ ਮੰਦਿਰ ਦੀ ਘਟਨਾ ਦੀ ਨਹੀਂ ਜਿੰਨੇ ਵੀ ਘਟਨਾਵਾਂ ਗੁਰਦੁਆਰਾ ਸਾਹਿਬ ਚ ਹੋ ਹਿੰਦੂ ਮੰਦਿਰਾਂ ਦੇ ਵਿੱਚ ਹੋ ਚੁੱਕੀਆਂ ਪੰਜਾਬ ਦੇ ਅੰਦਰ ਉਹ ਸਾਰੀ ਘਟਨਾਵਾਂ ਦੀ ਸੀਬੀਆਈ ਜਾਂਚ ਦੀ ਅੱਜ ਜਿਹੜੀ ਹੈ ਮੰਗ ਕੀਤੀ ਹੈ ਜਿਹਦੇ ਵਿੱਚ ਅਸੀਂ ਦੋ ਤਿੰਨ ਸਾਡੀ ਪਟੀਲੇ ਦੀ ਮੰਗਾ ਸੀਗੇ ਜਿਹਦੇ ਵਿੱਚ ਦੋ ਮੰਗਾ ਅੱਜ ਪ੍ਰਸ਼ਾਸਨ ਨੇ ਮੰਨਣ ਤੋਂ ਬਾਅਦ ਅਸੀਂ ਆਪਣਾ ਧਰਨਾ ਚੱਕਿਆ ਹੈਗਾ ਤਿੰਨ ਦਿਨ ਦਾ ਉਹਨਾਂ ਨੇ ਟਾਈਮ ਦਿੱਤਾ ਹੈ ਤਿੰਨ ਦਿਨ ਲਈ ਅਸੀਂ ਆਪਣਾ ਧਰਨਾ ਚੱਲ ਕੇ ਕੀਤਾ ਅਗਰ ਤਿੰਨ ਦਿਨ ਦੇ ਅੰਦਰ ਇਹ ਸਾਡੀ ਮੰਗਾ ਕਿਸ ਤਰ੍ਹਾਂ ਦਾ ਤੁਹਾਡਾ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਹੋਏਗੀ ਜੇ ਤਿੰਨ ਦਿਨ ਤੋਂ ਬਾਅਦ ਜੇ ਤੁਹਾਡੀ ਇਸ ਤਰ੍ਹਾਂ ਦਾ ਨਹੀਂ ਕੋਈ ਤੁਹਾਡੇ ਸੰਦਰਭ ਦੇ ਵਿੱਚ ਨਹੀਂ ਪੋਜੀਟਿਵ ਕੀਤਾ ਜਾਂਦਾ ਤਾਂ ਉਸ ਦੇ ਫਿਰ ਕੀ ਕਿਸ ਕਿਸ ਤਰ੍ਹਾਂ ਦਾ ਸੰਦਰਭ ਬਿੰਦੋਗੇ ਤੁਸੀਂ ਇਹਦੇ ਵਿੱਚ ਦੇਖੋ ਜੀ ਪੰਜਾਬ ਬੰਦ ਦੀ ਕਾਲ ਵੀ ਹੋਏਗੀ ਔਰ ਅਗਰ ਜਲਦੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਨਹੀਂ ਰੰਗੀ ਤੇ ਇਹ ਜਿਹੜਾ ਅੰਦੋਲਨ ਉਗਰ ਵੀ ਹੋ ਕੱਲਾ ਮੰਦਰ ਮੰਦਰੀ ਗੁਰਦੁਆਰਾ ਨੂੰ ਕਿਸੇ ਵੀ ਧਾਰਮਿਕ ਸਥਾਨ ਇਚ ਮਤ ਹੋ ਸਕਦਾ ਇਹ ਸਿਰਫ ਰਾਜਨੀਤੀ ਹੋ ਹੈ ਜੀ ਇਲੈਕਸ਼ਨਲ ਟਾਈਮ ਕਿਉਂ ਹੁੰਦਾ ਜੀ ਇਲੈਕਸ਼ਨਲ ਟਾਈਮ ਹੀ ਇਹਨਾਂ ਨੇ ਟਾਈਮ ਰੱਖਿਆ ਹੁੰਦਾ ਵੀ ਇਸ ਦਾ ਟਾਈਮ ਕਰਾਓ ਜੀ ਲਈ ਹੋਰ ਕੁਛ ਨਹੀਂ ਇਹਨਾਂ ਦਾ ਰਾਜਨੀਤੀ ਹੋ ਹੈ ਪ੍ਰਸ਼ਾਸਨ ਕੀ ਕਰੇ ਇਸ ਚੀਜ਼ ਜੀ ਜੇ ਅਗਰ ਸਕਿਉਰਿਟੀ ਟੈਟ ਹੁੰਦੀ ਤੇ ਅਕੋਰਡਿੰਗ ਨਹੀਂ ਹੁੰਦਾ ਸੀ ਇਹ ਸੁਣਨ ਚ ਆ ਰਿਹਾ ਜੋ ਇਹ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਵੱਲੋਂ ਕੋਈ ਇੱਥੇ ਮੈਨ ਆਏ ਨੇ ਇੱਥੇ ਜਾਂ ਇਸ ਦੇ ਦਰਮਿਆਨ ਕਿ ਨਹੀਂ ਆਏ ਜੀ 2 ਵਜੇ ਇੱਕ ਕਾਂਡੋ ਹੈ ਜੀ ਤੇ 7 ਵਜੇ ਇੱਥੇ ਆ ਕੇ ਕਹਿੰਦਾ ਜੀ ਉਹ ਤਾਂ ਮੈਂਟਲ ਬੰਦਾ ਜੀ ਉਸ ਮੈਂਟਲ ਆ ਕੇ ਮੰਦਰੀ ਚ ਉਹ ਮਤਲਬ ਮੂਰਤੀ ਨੂੰ ਖੰਡਿਤ ਕਰੇਗਾ मूर्ति खंडित कर और कई पिंड दा दस दे इथे बिल्कुल बिल्कुल कोई मतलब उन्होंने मिलया नहीं, नहीं। मंदिर ही मिलया उनू खंडित करने वास्ते जी ये हो गया बंदा ओ एन्ना काम ही है प्रशासन दा जद भी वो कर दे के मैंटल है जी और तने को भी अलावा है नहीं ਇਦਾਂ ਵੀ ਆਦੇ भी ਵਿਚ ਆ ਰਿਹਾ ਵੀ ਜੋ ਪੰਡਤ ਜੀ ਨੂੰ ਵੀ ਮਤਲਬ ਬਰਖਾਸ ਕੀਤਾ ਜਾਵੇਗਾ ਉਹਨਾਂ ਤੇ ਵੀ ਬਲੇਮ ਲਗਾਇਆ ਜਾ ਰਿਹਾ ਵੀ ਉਹਨਾਂ ਦੇ ਉਹਨਾਂ ਨੇ ਜਾਂ ਸਿਕਿਉਰਟੀ ਤੇ ਵੀ ਬਲੇਮ ਲਗਾਇਆ ਜਾ ਰਿਹਾ ਕਿ ਕਿਸ ਕੀ ਮੰਦੇ ਉਸ ਨੂੰ ਸਕਿਉਰਟੀ ਦਾ ਬਿਲਕੁਲ ਇਹ ਨਾ ਸਾਰੇ ਇੱਕ ਰਾਜਨੀਤੀ ਪਾਰਟੀ ਦਾ ਇਕੀ ਲੱਗਦਾ तो ਇਹ ਮਤਲਬ ਜੋ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਸਾਹਿਬ ਦੇ ਅੰਡਰ ਹੈ ਕਾਲੀ ਦੇਵੀ ਦਾ ਮੰਦਿਰ ਜੋ ਮਤਲਬ ਇਹ ਨੂੰ ਤੁਸੀਂ ਆਪਣਾ ਆਪਣੇ ਅੰਡਰ ਨਹੀਂ ਕਰਨਾ ਚਾਹੀਦਾ ਸੰਗਤਾਂ ਨੂੰ ਜਾਂ ਮਤਲਬ ਇਹ ਸਰਕਾਰ ਦੇ ਡੀਸੀ ਅੰਡਰ ਜਾਂ ਮਤਲਬ ਹਾਂਜੀ जी ਕੋਰਟ ਹੀ ਇਸ ਚੀਜ਼ ਤੋਂ ਪਾਇਆ ਹੈ ਜੀ ਜੀ ਵੀ ਮੰਦਿਰ ਜਿਹੜੇ ਹਨ ਧਾਰਮਿਕ ਮਤਲਬ ਜੀ ਬਾਹੂ ਦਿੱਤੇ ਜਾਣ ਇਸ ਸਿਕਿਉਰਿਟੀ ਰੀਜਨ ਕਿੱਥੇ ਰਹਿ ਗਿਆ ਜੀ ਜੇ ਡੀਸੀ ਦੇ ਅੰਡਰ ਪ੍ਰਸ਼ਾਸਨ ਦੇ ਅੰਡਰ ਸਾਰਾ ਕੁਝ ਫਿਰ ਸਿਕਿਉਰਿਟੀ ਇਸ ਤਰ੍ਹਾਂ ਇਹਨਾਂ ਦੇ ਪੁਕਤਾਂ ਇਤਜ਼ਾਮ ਕਿਉਂ ਨਹੀਂ ਕੀਤੇ ਜਾਂਦੇ ਖਾਣੋ ਹਾਂ ਜੀ ਸੀਨੀਅਰ ਇਸ ਚੀਜ਼ ਦੀ ਉਪਾਈ ਹੀ ਆ ਜੀ ਜੀ ਵੀ ਜਿਹੜੇ ਮੰਦਰਾਂ ਜਿਵੇਂ ਮਤਲਬ ਕਮੇਟੀਆਂ ਬਣੀ ਹੈ ਆਪਣਾ ਗੁਰਦੁਆਰਾ ਆ ਗਿਆ ਜੀ ਮੈਂਬਰ ਉਹਨੂੰ ਗਾਤਰੀ ਮੰਤਰ ਦਾ ਹੀ ਨਹੀਂ ਪਤਾ ਉਹ ਕਹਿੰਦਾ ਇੱਥੇ ਰਾਜ ਕਰੇਗਾ ਤੁਸੀਂ ਕੀ ਮੰਗ ਕਰਦੇ ਹੋ ਜੀ ਜੋ ਆਪਣਾ ਜਿਸ ਦੇ ਦਰਮਿਆਨ ਜੇ ਕੁਝ ਨਹੀਂ ਹੁੰਦਾ ਤਾਂ ਕੀ ਮੰਗ ਕਰਦੇ ਆ ਅਸੀਂ ਨੇ ਟਾਈਮ ਮੰਗਿਆ ਕੀ ਕਰ ਦਾਂਗੇ ਇੱਕ ਤਾਂ ਇਲੈਕਸ਼ਨ ਕੋਰਟ ਲੱਗਿਆ ਤਾਂ ਕਰਕੇ ਜੀ ਬਿਲਕੁਲ ਇੱਕ ਨੇ ਕਿਹਾ ਵੀ ਇੱਕ ਤਾਂ ਸਕورٹی ਜਿਹੜੀ ਅਸੀਂ ਮਤਲਬ ਢਾ ਮੈਨੇਜਰ ਨੇ ਮਤਲਬ ਉਹ ਕੁਸਤੀਫੋ ਜੋ ਮਰਜ਼ੀ ਕਰਾਉਣਾ ਨੇ ਜੀ ਜੀ ਜੇ ਆਪਣਾ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਮਤਲਬ ਉਸ ਤੋਂ ਦਰਮਿਆਨ ਫਿਰ ਤੁਸੀਂ ਕੀ ਕਰੋਗੇ ਫਿਰ ਉਹ ਵੀ ਲੱਗਦਾ ਜਿਹੜੇ ਤੁਸੀਂ ਕਹਿ ਰਹੇ ਹੋ 75 ਸਾਲ ਦੇ 75 ਸਾਲ ਦਾ ਮੰਦਰ ਦੇ ਉੱਪਰ ਮੈਨੇਜਰ ਥੋਪੇ ਗਏ ਨੇ ਮਤਲਬ ਉਹਨਾਂ ਕੀ ਕੀ ਲੱਗਦਾ ਤੁਹਾਨੂੰ ਵੀ ਉਹਨਾਂ ਨੂੰ ਮਤਲਬ ਬਰਖਾਸਤ ਕੀਤਾ ਜਾਣਾ ਚਾਹੀਦਾ ਜੀ ਬਰਖਾ ਉਹ ਤਾਂ ਇੱਕ ਪ੍ਰਾਈਵੇਟ ਬੰਦਾ ਇੱਕ ਬੰਦਾ ਰਿਟਾਇਰ ਹੋ ਗਿਆ ਜੀ ਸਾਲ ਦਾ 58 ਸਾਲ ਦਾ ਉਹਨੂੰ 75 ਸਾਲ ਦਾ ਲਾਇਆ ਉਹਨਾਂ ਨੇ ਚਤਾਲ साल ਦਾ बंदा कोई कर लेगा ਉੱਥੇ ਪੁੰਨੇ जी अपनी ਤੁਹਾਡੇ ਇਸ ਮੰਦਿਰ ਦੇ ਵਿੱਚ ਕਿੰਨੇ ਮਤਲਬ ਪੰਡਤ ਨੇ ਕਿੰਨੇ ਸਿਕਿਉਰਟੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਪੁਖਤਾਂ ਦੀਆਂ ਪੁਖਤਾਂ ਬੱਤੀਆਂ ਉਹ ਇਨਾਂ ਨੇ ਰੱਖਿਆ ਜਿਹੜੀ ਮੰਦਿਰ ਦੀ ਸਿਕਿਉਰਟੀ ਹੈ ਨਾ ਜੀ ਕੋਈ ਕਿਧਰੇ ਬੜਿਆ ਹੈ ਕੋਈ ਕਿਧਰੇ ਰੱਖਿਆ ਹੈ ਕੋਈ ਕਿਧਰੇ ਬਗ ਕੰਮ ਲੈ ਰਿਹਾ ਹੈ ਕੋਈ ਕਿਧਰੇ ਕੰਮ ਲੈ ਰਿਹਾ ਹੈ ਤੁਸੀਂ ਮਤਲਬ ਸੁਣਨ ਚ ਆਏ ਹੋ ਤੁਸੀਂ 72 75 ਅਤੇ ਇਹ ਠਾਲੀ ਮੇਰੇ ਕਾਫੀ ਕੜ ਤੋਂ ਕੜ ਵੀ 200 ਮਤਲਬ ਕੰਪਲੇਂਟਾਂ ਦੇਈ ਹੈ ਡੀ ਸਾਹਿਬ ਨੂੰ ਕੋਈ ਵੀ ਜਵਾਬ ਨਹੀਂ ਇਹਨਾਂ ਦਾ ਬਿਲਕੁਲ ਸਕਿਉਰਟੀ ਬਾਰੇ ਕਈ ਵਾਰ ਮਤਲਬ ਜਾ ਚੁਕੇ ਮਿਲ ਚੁਕੇ ਪਰਸਨਲੀ ਕੋਈ ਜਵਾਬ ਨਹੀਂ ਇਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਜਵਾਬ ਨਹੀਂ ਦਿੰਦੇ ਤਸੱਲੀ ਦਾ ਜਵਾਬ ਦਿੰਦੇ ਹਾਂ ਜੀ ਦੇਖ ਲਾਂਗੇ ਠੀਕ ਹੈ ਦੇਖ ਲਾਂਗੇ ਜਿਹੜਾ ਹੁਣ ਪੈਸਾ ਉਹ ਪੈਸਾ ਆਪਣਾ ਕਰੀ ਜਾਂਦੇ ਆ ਜੀ ਇੱਕ ਕਮਰਾ ਬਣਾਤਾ ਕਹਿੰਦੇ 2 ਲੱਖ ਰੁਪਏ ਜੀ ਦਾ ਜੀ ਜੋ ਲਗੇ ਨੇ 50000 ਰੁਪਏ ਜਿਹੜੇ ਮੈਂਬਰ ਇਹਨਾਂ ਨੇ ਬਣਾ ਦੇ ਦਰਮਾਸ ਬੋਰਡ ਦੇ ਜੀ ਪ੍ਰਾਈਵੇਟ ਬੰਦੇ ਜੀ ਜੀ ਜੀ ਉਹ ਸਾਰਾ ਪੈਸਾ ਇਹਨਾਂ ਸਰਕਾਰੀ ਅਫਸਰ ਜਿਹੜੇ ਆ ਮਿਲ ਕੇ ਕਰ ਰਹੇ ਕੰਮ ਠੀਕ ਇਹ ਸਨ ਸਾਡੇ ਨਾਲ ਪੰਡ ਜੀ ਜੋ ਮੰਦਰ ਕਮੇਟੀ ਵੱਲੋਂ ਜੋ ਪ੍ਰਧਾਨ ਨੇ ਜਾਂ ਸਿਕਿਉਰਟੀ ਨੇ ਇਹਨਾਂ ਨੂੰ ਚੇਂਜ ਕੀਤਾ ਜਾਵੇ ਤੇ ਦੇਖਦੇ ਰਹੋ ਪੰਜਾਬ ਟੀਵੀ ਧੰਨਵਾਦ